ਖਾਲਸਾ ਜਿੰਦਾਬਾਦ ਜ਼ਿੰਦਾਬਾਦ ਖਾਲਸਾ ਜਿੰਦਾਬਾਦ ਜ਼ਿੰਦਾਬਾਦ ਖਾਲਸਾ ਜਿੰਦਾਬਾਦ ਜ਼ਿੰਦਾਬਾਦ ਅਲਖਤਾਰ ਜਿੰਦਾਬਾਦ ਅਰੇ ਗੱਲਣਾ ਭਾਈਆਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਕਾਲੀ ਦੇਵੀ ਮੰਦਿਰ ਦੇ ਬਾਹਰ ਤੋਂ ਤਸਵੀਰਾਂ ਸੋ ਜਿੱਥੇ ਹਿੰਦੂ ਜਿੱਥੇ ਬੰਦਿਆਂ ਵੱਲੋਂ ਸ਼ਿਵ ਸ਼ਾਨਕ ਸਮਰਥਕਾਂ ਵੱਲੋਂ ਮੰਦਿਰ ਦੇ ਬਾਹਰ ਦੇ ਬਿਲਡਿੰਗ ਦੀ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਇਹ ਜਿੱਥੇ ਬੰਦਿਆਂ ਵੱਲੋਂ ਵੀ ਸੋ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਹਾਂ ਆ ਪੰਜਾਬ ਟੀਵੀ ਖਬਰ ਚੈਨਲ ਦੇ ਉੱਪਰ ਸੋ ਤੁਸੀਂ ਦੇਖ ਸਕਦੇ ਹੋ ਮਾਹੌਲ ਜਿਸ ਤਰ੍ਹਾਂ ਬਰਮਾਇਆ ਸੋ ਤੁਸੀਂ ਦੇਖ उपर ਸ਼ਤ जो ਜੋ ਨੌਜਵਾਨ ਹਿੰਦੂ ਜੱਥੇਬੰਦੀਆਂ ਸ਼ਿਵਸਾਨਾ ਸਮੁੱਚੇ ਖੜੇ ਨੇ ਸੋ ਉਹਨਾਂ ਨੇ ਪਥਰਾਅ ਕੀਤਾ ਸੋ ਉਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਵੀ ਉਹਨਾਂ ਦਾ ਉਹਨਾਂ ਉੱਪਰ ਪਥਰਾਅ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਸੀਨੀਅਰ ਅਧਿਕਾਰੀ ਇਸ ਤਰ੍ਹਾਂ ਕਿ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਸੋ ਆਪ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਜੀ ਦੇਖ ਸਕਦੇ ਹਾਂ ਨਾਨਕ ਸਿੰਘ ਐਸਐਸਪੀ ਨਾਨਕ ਸਿੰਘ ਜੀ ਸੋ ਲਾਈਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਲੀ ਦੇਵੀ ਮੰਦਿਰ ਦੇ ਪਹਾੜ ਤੋਂ ਤਸਵੀਰਾਂ ਸੋ ਜਿੱਥੇ ਭਾਰੀ ਗਿਣਤੀ ਦੇ ਵਿੱਚ ਸਿੱਖ ਜੱਥੇਬੰਦੀਆਂ ਔਰ ਭਾਰੀ ਗਿਣਤੀ ਦੀ ਤਦਾਰ ਦੇ ਵਿੱਚ ਪ੍ਰਸ਼ਾਸਨ ਸੋ ਦੇਖਣਾ ਹੋਏਗਾ ਉਪਰ ਪ੍ਰਸ਼ਾਸਨ ਵੱਲੋਂ ਦੋਨਾਂ ਧਿਰਾਂ ਨੂੰ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਕਾਲੀ ਦੇਵੀ ਮੰਦਿਰ ਦੇ ਬਾਹਰ ਤੋਂ ਤਸਵੀਰਾਂ ਸੋ ਜਿੱਥੇ Hindu ਜਿੱਥੇ ਬੰਦੀਆਂ ਵੱਲੋਂ ਸ਼ਿਵ ਸੈਨਿਕ ਸਮਰਥਕਾਂ ਵੱਲੋਂ ਮੰਦਿਰ ਦੇ ਬਾਹਰ ਦੇ ਬਿਲਡਿੰਗ ਦੀ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਜਿੱਥੇ ਬੰਦੀਆਂ ਵੱਲੋਂ ਔਰ ਸ਼ਿਵ ਸੈਨਾ ਦੇ ਲੱਗੀ ਗੋਲੀ ਲੱਗੀ ਗੋਲੀ ਲੱਗੀ ਉਹ ਗੋਲੀ ਲੱਗੀ ਸੰਗਦੇ ਗੋਲੀ ਲੱਗੀ ਗੋਲੀ ਲੱਗੀ ਤੁਸੀਂ ਦੇਖ ਸਕਦੇ ਹੋ